ਲੱ ਸਾਡੇ ਨਾਂ ਬਤਾਇਆ ਅੱਜ ਤੇਤਾ ਵੀ ਨਾ ਆਇਆ ਸਾਨੂੰ ਦੇਖਦੇ ਆ ਸਾਰੀ ਅੱਖ ਕੰਮ ਦੀ ਮੱਥੇ ਤੇ ਵੱਟ ਪਾਏ ਹੋਏ ਨੇ ਐ ਤਾਂ ਬਦਲੇ ਸਜਣ ਰਤ ਰਤ ਜਿਵੇਂ ਕਿਸੇ ਦੇ